ਜੇ ਤੁਸੀਂ A80 ਕੋਲ ਆਪਣੀ ਅਰਜੀ ਦਰਜ ਕਰਦੇ ਹੋ ਇਸ ਦੇ ਮਿਲਣ ਤੇ ਅਸੀਂ ਪੁਸ਼ਟੀ ਕਰਾਂਗੇ ਅਤੇ ਤੁਹਾਨੂੰ ਇੱਕ ਚਿੱਠੀ ਭੇਜ ਕੇ ਦੱਸਾਂਗੇ ਕਿ ਅੱਗੇ ਕੀ ਹੋਵੇਗਾ ਅਸੀਂ ਉਸ ਵਿਭਾਗ ਜਿਸ ਪਹਿਲਾਂ ਫੈਸਲਾ ਕੀਤਾ ਸੀ ਅਤੇ ਕਿਸੇ ਹੋਰ ਤਿਰਨੂ ਵੀ ਸਮੀਖਿਆ ਬਾਰੇ ਸੂਚਿਤ ਕਰਾਂਗੇ ਜਿਸ ਵਿਭਾਗ ਨੇ ਫੈਸਲਾ ਕੀਤਾ ਸੀ ਉਹਨਾਂ ਨੂੰ ਉਸ ਫੈਸਲੇ ਦੀ ਕਾਪੀ ਅਤੇ ਉਹਨਾਂ ਕੋਲ ਹੋਰ ਸਾਰੇ ਸੰਬੰਧਿਤ ਦਸਤਾਵੇਜ਼ਾਂ ਜਿਨ੍ਹਾਂ ਦੇ ਆਧਾਰ ਤੇ ਫੈਸਲਾ ਕੀਤਾ ਸੀ A80 ਨੂੰ ਭੇਜਣ ਦੀ ਲੋੜ ਹੈ ਉਤੋਂ ਅਨੁ ਤੱਕ ਇਸ ਰਿਪੋਰਟ ਦੇ ਕਾਪੀਆਂ ਭੇਜਣਗੇ ਜ਼ਿਆਦਾਤਰ ਪ੍ਰਵਾਸੀ ਅਤੇ ਸ਼ਰਨਾਰਥੀ ਮਾਮਲਿਆਂ ਨੂੰ ਛੱਡ ਕੇ ਇਨ੍ਹਾਂ ਮਾਮਲਿਆਂ ਵਿੱਚ ਤੁਸੀਂ ਜਾਂ ਤੁਹਾਡਾ ਪ੍ਰਤੀਨਿਧ ਸਾਨੂੰ ਅਰਜੀ ਪਾ ਕੇ ਇਹਨਾਂ ਦਸਤਾਵੇਜ਼ਾਂ ਦੀਆਂ ਕਾਪੀਆਂ ਦੀ ਮੰਗ ਕਰ ਸਕਦੇ ਹੋ ਕਿਰਪਾ ਕਰਕੇ ਇਹਨਾਂ ਦਸਤਾਵੇਜ਼ਾਂ ਦੀਆਂ ਕਾਪੀਆਂ ਦੀ ਮੰਗ ਛੇਤੀ ਤੋਂ ਛੇਤੀ ਕਰੋ ਅਸੀਂ ਤੁਹਾਨੂੰ ਲਿਖ ਕੇ ਦੱਸਾਂਗੇ ਕਿ ਸਮੀਖਿਆ ਦਾ ਅਗਲਾ ਕਦਮ ਕੀ ਹੋਵੇਗਾ ਜੋ ਕਿ ਸਮੀਖਿਆ ਅਦीन ਫੈਸਲੇ ਦੀ ਕਿਸਮ ਤੇ ਨਿਰਭਰ ਕਰਦਾ ਹੈ ਅਸੀਂ ਤੁਹਾਨੂੰ ਲਿਖ ਕੇ ਵਧੇਰੇ ਜਾਣਕਾਰੀ ਦੀ ਮੰਗ ਵੀ ਕਰ ਸਕਦੇ ਹਾਂ। ਅਸੀਂ ਤੁਹਾਡੇ ਨਾਲ ਅਤੇ ਕਿਸੇ ਹੋਰ ਧਿਰ ਨਾਲ ਇਸ ਮਾਮਲੇ ਬਾਰੇ ਗੱਲਬਾਤ ਕਰਨ ਲਈ ਇੱਕ ਕਾਨਫਰੰਸ ਜਾਂ ਸੁਣਵਾਈ ਵੀ ਕਰ ਸਕਦੇ ਹਾਂ। ਜਾਂ ਅਸੀਂ ਇਸ ਮਾਮਲੇ ਨੂੰ ਸੁਣਵਾਈ ਲਈ ਸਿੱਧਾ ਸੂਚੀਬਾਤ ਕਰ ਸਕਦੇ ਹਾਂ। ਕਿਰਪਾ ਕਰਕੇ ਕਾਨਫਰੰਸਾਂ ਅਤੇ ਸੁਣਵਾਈਆਂ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਵੀਡੀਓ ਵੇਖੋ ਜੋ ਇਸ ਕਿਸਮ ਦੇ ਵਾਕਿਆਤ ਨਾਲ ਸੰਬੰਧਿਤ ਹਨ। ਜਦੋਂ ਅਸੀਂ ਕਿਸੇ ਫੈਸਲੇ ਦੀ ਸਮੀਖਿਆ ਕਰਦੇ ਹਾਂ ਤਾਂ ਤੁਸੀਂ ਸਾਨੂੰ ਨਵੀਂ ਜਾਣਕਾਰੀ ਵੀ ਦੇ ਸਕਦੇ ਹੋ ਜੇ ਸਾਡੀ ਨਿਗਾਹ ਵਿੱਚ ਕੋਈ ਨਵੀਂ ਜਾਣਕਾਰੀ ਲਿਆਉਣੀ ਚਾਹੁੰਦੇ ਹੋ ਤਾਂ ਕਿ ਅਸੀਂ ਵੇਖੀਏ ਤਾਂ ਕਿਰਪਾ ਕਰਕੇ ਉਹ ਸਾਨੂੰ ਛੇਤੀ ਤੋਂ ਛੇਤੀ ਦਿਓ ਅਸੀਂ ਤੁਹਾਨੂੰ ਲੇਖ ਕੇ ਸੱਦਾ ਦੇ ਸਕਦੇ ਹਾਂ ਜਾਂ ਨਿਰਦੇਸ਼ ਕਰ ਸਕਦੇ ਹਾਂ ਕਿ ਤੁਸੀਂ ਸਾਨੂੰ ਸਮੀਖਿਆ ਸੰਬੰਧੀ ਜਾਣਕਾਰੀ ਦਿਓ ਜਾਂ ਕਿ ਨਿਸ਼ਚਿਤ ਮਿਤੀ ਤੱਕ ਜਾਣਕਾਰੀ ਤੇ ਟਿੱਪਣੀ ਕਰੋ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਨਿਯਤ ਕੀਤੀ ਮਿਤੀ ਤੱਕ ਹੀ ਕਰੋ ਤੁਸੀਂ ਦਸਤਾਵੇਜ਼ ਸਾਡੀ ਆਨਲਾਈਨ ਜਮ੍ਹਾਂ ਕਰਨ ਵਾਲੀ ਪ੍ਰਣਾਲੀ ਦੁਆਰਾ ਵੀ ਜਮ੍ਹਾਂ ਕਰ ਸਕਦੇ ਹੋ ਜੇ ਤੁਸੀਂ ਦਸਤਾਵੇਜ਼ ਆਨਲਾਈਨ ਨਹੀਂ ਜਮ੍ਹਾਂ ਕਰ ਸਕਦੇ ਤਾਂ ਅਸੀਂ ਈਮੇਲ ਕੀਤੇ ਜਾਣ ਨੂੰ ਤਰਜੀਹ ਦੇਾਂਗੇ ਪਰ ਅਸੀਂ ਫੈਕਸ ਜਾਂ ਡਾਕ ਰਾਹੀਂ ਜਾਂ ਖੁਦ ਸਾਡੇ ਦਫ਼ਤਰ ਪਹੁੰਚੇ ਦਸਤਾਵੇਜ਼ ਵੀ ਸਵੀਕਾਰ ਕਰਦੇ ਹਾਂ ਕਿਰਪਾ ਕਰਕੇ ਨੋਟ ਕਰੋ ਕਿ ਤੁਸੀਂ ਜਿਹੜੀ ਜਾਣਕਾਰੀ ਸਾਨੂੰ ਸਮੀਖਿਆ ਪ੍ਰਕਿਰਿਆ ਸਮੇਂ ਦੇਣੀ ਹੈ ਉਹ ਆਮ ਤੌਰ ਤੇ ਉਹੀ ਹੁੰਦੀ ਹੈ ਜਿਹੜੀ ਤੁਸੀਂ ਫੈਸਲਾ ਕਰਨ ਵਾਲੇ ਵਿਭਾਗ ਅਤੇ ਕਿਸੇ ਹੋਰ ਤਰਫ ਨੂੰ ਦਿੱਤੀ ਸੀ ਇਸ ਮਾਮਲੇ ਵਿੱਚ ਅਸੀਂ ਤੁਹਾਨੂੰ AAT ਦੇ ਮੈਂਬਰ मैंबर ਕੀਤੀ ਜਾ जा ਇੱਕ एक दिशा ਸੁਣਵਾਈ सुनवाई ਭਾਗ ਲੈਣ ਲਈ ਵੀ ਕਹਿ ਸਕਦੇ ਹਾਂ ਅਸੀਂ ਤੁਹਾਨੂੰ ਇੱਕ ਚਿੱਠੀ ਭੇਜਾਂਗੇ ਜਿਸ ਵਿੱਚ ਦਿਸ਼ਾ ਨਿਰਦੇਸ਼ ਸੁਣਵਾਈ ਦੀ ਮਿਤੀ ਸਮਾਂ ਅਤੇ ਜਗ੍ਹਾ ਬਾਰੇ ਵੇਰਵੇ ਹੋਣਗੇ ਦਿਸ਼ਾ ਨਿਰਦੇਸ਼ ਸੁਣਵਾਈ AAT ਦੇ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ ਤੇ ਕੀਤੀ ਜਾ ਸਕਦੀ ਹੈ ਜਾਂ ਫੋਨ ਜਾਂ ਵੀਡੀਓ A80 ਦਾ ਮੈਂਬਰ ਤੁਹਾਡੇ ਨਾਲ ਅਤੇ ਕਿਸੇ ਹੋਰ ਧਿਰ ਨਾਲ ਉਹਨਾਂ ਮੁੱਦਿਆਂ ਬਾਰੇ ਗੱਲਬਾਤ ਕਰੇਗਾ ਜਿਨ੍ਹਾਂ ਬਾਬਤ A80 ਨੂੰ ਫੈਸਲਾ ਲੈਣ ਦੀ ਜ਼ਰੂਰਤ ਹੈ ਨਾਲ ਹੀ ਤੁਹਾਡੇ ਜਾਂ ਕਿਸੇ ਹੋਰ ਧਿਰ ਵੱਲੋਂ ਸਾਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਬਾਰੇ ਅਤੇ ਸਮੀਖਿਆ ਦੇ ਅਗਲੇ ਕਦਮਾਂ ਬਾਰੇ ਜੇ ਤੁਸੀਂ ਦਿਸ਼ਾ ਨਿਰਦੇਸ਼ ਸੁਮਾਈ ਵਿੱਚ ਭਾਗ ਨਹੀਂ ਲੈ ਸਕਦੇ ਤਾਂ ਜਿੰਨੀ ਛੇਤੀ ਸੰਭਵ ਹੋਵੇ ਸਾਨੂੰ ਇਸ ਬਾਰੇ ਸੂਚਿਤ ਕਰੋ ਤੁਹਾਨੂੰ ਸਾਨੂੰ ਲਿਖ ਕੇ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਸ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕਤੇ ਅਤੇ ਸਾਨੂੰ ਕੋਈ ਵੀ ਸਹਾਇਕ ਦਸਤਾਵੇਜ਼ ਜਿਵੇਂ ਕਿ ਮੈਡੀਕਲ ਸਰਟੀਫਿਕੇਟ ਭੇਜੋ ਅਸੀਂ ਤਾਰੀਖ ਤਾਂ ਹੀ ਬਦਲਾਂਗੇ ਜੇ ਅਸੀਂ ਸੰਤੁਸ਼ਟ ਹੋਈਏ ਕਿ ਤੁਹਾਡਾ ਕਾਰਨ ਜਾਇਜ਼ ਹੈ ਜੇ ਤੁਸੀਂ ਸਮੀਖਿਆ ਦੀ ਅਰਜ਼ੀ ਦੇਣ ਵਾਲੇ ਹੋ ਤਾਂ ਤੁਸੀਂ ਕਿਸੇ ਵੀ ਸਮੇਂ ਆਪਣੀ ਅਰਜ਼ੀ ਨੂੰ ਵਾਪਸ ਲੈਣ ਦੀ ਚੋਣ ਕਰ ਸਕਦੇ ਹੋ ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਨੂੰ ਇਸ ਬਾਰੇ ਸਾਨੂੰ ਲਿਖਤੀ ਰੂਪ ਵਿੱਚ ਦੱਸਣ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਸਾਡੇ ਨਾਲ ਸੰਪਰਕ, ਈਮੇਲ, ਫੋਨ ਜਾਂ ਸਮੀਖਿਆ ਦੇ ਦੌਰਾਨ ਖੁਦ ਹਾਜ਼ਰ ਹੋ ਕੇ ਕਰ ਸਕਦੇ ਹੋ। ਇਹ ਤੁਰੰਤ ਸਾਨੂੰ ਦੱਸਣਾ ਜ਼ਰੂਰੀ ਹੈ ਜੇ ਤੁਹਾਡੇ ਸਰਨਾਮੇ ਜਾਂ ਸੰਪਰਕ ਵੇਰਵੇ ਸਮੀਖਿਆ ਦੌਰਾਨ ਬਦਲ ਜਾਣ ਤਾਂ ਜੋ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ। ਇਹ ਐਟੀ ਸੰਬੰਧੀ ਹੋਰ ਜਾਣਕਾਰੀ ਤੁਹਾਨੂੰ ਇਸ ਲੜੀ ਦੇ ਹੋਰ ਵੀਡੀਓ ਵੇਖਣ ਨਾਲ ਮਿਲ ਸਕਦੀ ਹੈ। ਸਾਡੀ ਵੈੱਬਸਾਈਟ ਤੇ ਜਾ ਕੇ ਜਾਂ ਸਾਨੂੰ 1800 ਨੰਬਰ ਤੇ ਫੋਨ ਕਰਕੇ ਕਿਰਪਾ करके नोट करो ਕਿ AAT ਦੇ ਕਰਮਚਾਰੀ ਸਾਡੀ ਪ੍ਰਕਿਰਿਆ ਸੰਬੰਧ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਦੇ ਸਕਦੇ ਹਨ ਪਰ ਤੁਹਾਡੀ ਅਰਜੀ ਸੰਬੰਧੀ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦੇ